You. Hello, hello you tube welcome welcome aaj kithe le ande ho nakli paise de ke na to le le aap ke enu assi nakli paise de dete nakli dete petrol bhi poaye ande to washing bhi karai kaade ch petrol poaya inni foolan ka band de vich petrol poaya ho mm. nakli ਕਸੇ ਹੋ ਗਏ ਤੇ ਫਿਰ ਵੀ ਕਿੰਨੇ ਬਾਤ ਚਕੇ ਮੇਰੇ ਕੈਸੀ ਹੈ ਨਾ ਇਹਦੇ ਤੋਂ ਅਸੀਂ ਅਸੀਂ ਪਾਰਕਿੰਗ ਚ ਨਹੀਂ ਖੜੀ ਕੀਤੀ ਸਾਨੂੰ 2.50 ਚਲਾਨ ਕੱਟ ਲਿਆ ਚਲਾਨ ਕੱਟ ਲਿਆ ਫਿਰ ਤੁਸੀਂ ਇਹਦੇ ਉਸ ਕੋਸਟ ਦਿੱਤੀ ਹੈ 300 ਇਹਦੇ ਤੋਂ ਹੀ ਨਹੀਂ ਦਿੱਤੀ ਗੇਨ ਜਲਦੀ ਜਲਦੀ ਕਾਊਂਟ ਕਰ ਕਿੰਨੇ ਪੈਸੇ ਭੋਜਨ ਹੈ ਪੰਜ ਪੰਜ ਪੰਜ ਅੱਛਾ ਤੇ ਹੁਣ ਜਿਹੜੇ ਤੇਰੇ ਕੋਲ ਪੈਸੇ ਆਏ ਇਹਨਾਂ ਐਨੂ ਐਨੂ ਇਹ ਬੰਦਾ ਬਹੁਤ ਖਰਾਬ ਆ ਯਾਰ ਠੀਕ ਹੈ ਨਾ ਚਲੋ ਇਹਨਾਂ ਕਰੋ ਇੰਜੋਏ ਠੀਕ ਹੈ ਹੁਣ ਤੂੰ ਕਰਦੇ ਹੈਲੋ ਹੈਲੋ ਓਕੇ ਹੈਲੋ ਤੇ ਜਵਾਕਾ ਦਾ ਤੁਸੀਂ ਵੇਖਿਆ ਜਵਾਕਪੁਰਾ ਇੰਜੋਏ ਕਰਦੇ ਪਿਆ ਤੇ ਮਾਤਾ ਸ਼ਿਲੀ ਜੀ ਆਪਣੇ ਕਰ ਰਿਹਾ ਕੰਮ ਕਰ ਲਿਆ ਕੰਮ ਵਿਚਾਰਾ ਸਵੇਰ ਦੇ ਕੰਮ ਕਰੀ ਜਾਂਦੇ ਇੱਕੋ ਛੁੱਟੀ ਹੁਣ ਹਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਬੜੀ ਘੈਂਟ ਜੀ ਚੀਜ਼ ਬਖਾਉਣੇ ਆ ਮਮੀ ਹੋਣਾ ਨੇ लाई ਬੜੀ ਵਧੀਆ ਮਤਲਬ ਲਾਈ ਹੋਈ ਆ ਸਬਜੀ ਲਾਈ ਆ ਤੁਹਾਨੂੰ ਮੈਂ ਬਖਾਉਣਾ ਆ ਆਜੋ ਆ ਵੇਖੋ ਆਪਣੇ ਘਰੇ ਲਾਈ ਮਮੀ ਹੋਣਾ ਨੇ ਸਬਜੀ ਤੇ ਆ ਆਪਾਂ ਲਿਆਂਦੇ ਸੀਗੇ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਤੋਂ ਨਾ ਇਦਾਂ ਦੇ ਪੈਕੇਟ ਮਿਲ ਜਾਂਦੇ ਉਹਦੇ ਵਿੱਚ ਬਣੀ ਬਣਾਈ ਖਾਦ ਪਹਾੜੀ ਮਿਰਚ ਇਹ ਕਹਿੰਦੇ ਸ਼ਿਮਲਾ ਮਿਰਚ ਅੱਛਾ ਤੇ ਆਹ ਦੋ ਰੰਗਾਂ ਦੀ ਮਿਰਚ ਇੱਕ ਰੈੱਡ ਤੇ ਇੱਕ ਗ੍ਰੀਨ ਓਕੇ ਠੀਕ ਦੀ ਤਰ੍ਹਾਂ ਇੱਕ ਬੂਟੀ ਆ ਆਹ ਵਾਲੀ ਠੀਕ ਹੈ ਤੇ ਖੀਰੇ ਮੰਗੇ ਤੇ ਖੀਰੇ ਤੇ ਆਹੋ ਉਹ ਤੇ ਆਪਣੇ ਕੱਦੂ ਤੇ ਹੈਗੇ ਛੋਟੀਆਂ ਮਿਰਚਾਂ ਠੀਕ ਹੈ ਹਾਂ ਹੈਗੇ ਨੇ ਫਲਾਵਰ ਓਕੇ ਫਿਰ ਜਿਹੜੇ ਇਨਾ ਮੈਂ ਸਗਰਜੀ ਜੂਟੀ ਅੰਬਸਾਰਾ ਉੱਧਰ ਗਈ ਸੀ ਉੱਥੇ ਮੈਨੂੰ ਬਹੁਤ ਵਧੀਆ ਲੱਗੇ ਜਿਉਂਵਰਸਿਟੀ ਤੋਂ ਮੈਂ ਨਾ ਕੋਈ ਚੀਜ਼ ਲੈਣ ਲੱਗੀ ਸੀ ਹਾਂ ਤੇ ਮੈਨੂੰ ਉੱਥੇ ਬੈਗ ਦਿਖਾਈ ਦੇਗੇ ਤੇ ਇਹ ਮੈਂ 20 20 ਰੁਪਏ ਦਾ ਇੱਕ ਉੱਥੋਂ ਬੈਗ ਲਿਆ ਤੇ ਇਸ ਬੈਗ ਦੇ ਵਿੱਚ ਮੈਂ ਤਰ੍ਹਾਂ ਤੇ वेस्ट ਇਸ ਤੀਜਾ ਵਜਤੋ ਕੋਈ ज्यादा ਉਹ नहीं ਹੈਗਾ नॉर्मल ਪਾਣੀ ਦੀ ਚੀਜ਼ ਜਿਵੇਂ ਕਟ के सारा कुछ लाया हुआ नॉर्मल ਨੋਰਮਲ ਆ ਤੁਸੀਂ ਵੀ ਆਪਦੇ ਘਰੇ ਲਾ ਸਕਦੇ ਹੋ ਤੇ ਤੇ ਇਹ ਸਾਡੀ ਗਲੀ ਤੇ ਗਲੀ ਤੇ ਜਵਾਕ ਤੇ ਜਵਾਕ ਜਿਹੜੇ ਹੈਗੇ ਪੂਰਾ ਇੰਜੋਏ ਕਰੀ ਜਾਂਦੇ ਆ ਤੇ ਤੁਹਾਨੂੰ ਇੱਕ ਬੰਦੇ ਨਾਲ ਪਤਾ ਨਹੀਂ ਕਿਉਂ ਗੋਡਾ ਫੜੀ ਹੁੰਦਾ ਕੀ ਹੋਇਆ ਪਤਾ ਨਹੀਂ ਹੁੰਦਾ ਗੋਡੇ ਨੂੰ ਕੀ ਆਇਆ ਕੁਛ ਦੇ ਆਂਦੇ ਗੋਡੇ ਨੂੰ ਕੀ ਹੋਇਆ ਥੱਲੇ ਵੱਜੇ ਕਿੱਥੇ ਥੱਲੇ ਵੱਜੇ ਉਧਰ ਸਾਈਡਲ ਚਲਾਇਂਦੇ ਅਰਮਾਨ ਦੇ ਠੁੱਕੇ ਸਾਈਡ ਬਣਾ ਲੇਗੇ ਹਾਂ ਤੂੰ ਵੱਜਾ ਹਾਂਜੀ ਦੋ ਵਾਰੀ ਵੱਜੇ ਹੋ ਨੇ ਉਹ ਠੀਕ ਯਾਰ ਆਂਦਾ ਸਾਈਕਲ ਦੇ ਦੇ ਮੈਨੂੰ ਸਾਈਕਲ ਚਲਾ ਲੈਂਦੇ। ਹੂੰ ਤੂੰ ਸਾਈਕਲ ਦੇ ਵਿੱਚ ਹੀ ਵਾਜੋ। ਪਿੱਛੇ ਕਿੱਥੇ ਬਹੂੰਗਾ? ਮੇਰੇ ਖੜੂ। ਪਿੱਛੇ ਕਿੱਥੇ ਇੱਥੇ ਖੜ੍ਹ ਜਾ ਮਗਰ। ਚੱਲ ਇੱਥੇ ਖੜ੍ਹਦਾ ਮੈਂ ਚੱਲ। ਜੇ ਮੈਂ ਨਾਲ ਚੱਲਾ ਚਲਾ ਚੱਲ। ਲੈ ਖੜ੍ਹ ਗਿਆ ਮਗਰ। ਚਲਾ। ਚਲਾ ਹੁਣ ਮੈਂ ਮਗਰ ਖੜ੍ਹਦਾ ਗਿਆ। ਚਲਾ। ਚੱਲ ਗਿਆ ਚਿਲਾ ਚਿਲਾ ਚਿਲਾ ਚਿਲਾ ਚਿਲਾ ਚਿਲਾ ਚਿਲਾ ਚਿਲਾ ਚਿਲਾ ਚਿਲਾ ਚਿਲਾ ਬਹੁਤੀ ਚਿਲਾ ਲੈ ਚੱਲ ਬੇ ਆ ਗੱਲ ਗਲਤ ਹੈ ਯਾਰ ਮੈਨੂੰ ਤੂੰ ਉੱਧਰ ਲੈ ਗਿਆ ਮੈਂ ਚਲੂ ਰਿਹਾ ਮੈਂ ਚਲਾ ਮੈਂ ਤੂੰ ਮਗਰ ਖੜ ਦੀ ਮੈਂ ਚਲੋ ਤੂੰ ਮਗਰ ਮਾ ਕਰ ਗਾ ਮਾ ਕਰ ਮਾ ਕਰ ਖੜ ਗਿਆ ਖੜ ਗਿਆ ਤੂੰ ਤਾਂ ਦੇਖਦਾ ਹੀ ਨਹੀਂ ਚਲਾਵਾ ਲੈ ਜਾ ਮੈਨੂੰ ਪਤਾ ਦੱਸ ਨੀ ਹੋਇਆ ਕੀ ਤੈਨੂੰ ਖੜਾ ਹੋ ਖੜਾ ਹਾਂ ਹਾਂ ਹੋਂ ਦੱਸੋ ਤੁਸੀਂ ਹੋ ਗਿਆ ਸਹੀ ਗੁੱਡ ਆ ਓ ਓ ਚੱਕ ਕੇ ਰਜਾਸ ਕੀ ਹੋਇਆ ਡਿੱਗ ਪਿਆ ਦੇਖ ਬਿਆ ਦੇਖ ਬਿਆ ਬਾ ਨੱਚ ਨੱਚ ਚਾਰ ਅਕਸੀ ਰਹਿ ਨੱਚ ਨਾ ਚ ਨੱਚ ਨੱਚ ਕਿੱਈ ਆ ਛੜਾ ਕੇ ਨੱਚ ਥੇ ਬਾਤ ਹੀ ਵਿਖਾਉਂਗਾ ਓਏ ਆਹ ਨਾ ਐਡਿਟ ਵੀ ਤਾਂ ਕਰਨੀ ਆ ਕਿ ਨਾ ਕਰ ਐਡਿਟ ਹੈ ਵਧੀਆ ਵਧੀਆ ਵਧੀਆ ਵਧੀਆ ਠੀਕ ਸਰ ਭਾਈ ਪਿੱਛਾ ਹੈਲੋ ਹੈਲੋ ਕਰ ਦਿਓ जी हेलो यह... कर दियो ओए हेलो 4:00 बजे था बहुत बढ़िया बढ़िया कर दियो ठीक है 4:00 बजे की हां ठीक हो बढ़िया हो ठीक है हां किधर जाना अच्छा आप ही है हां वे आप चलाओनी है हेलो कर दियो बाएं कर दे बाएं जब बाएं कर दो बाएं कर दो एंग कर दियो एंग कर दियो हां जी सब चीज ले लो लेजिए चलो ले सब मार दे ओए आप भी तो बैठने दे ऊपर इथे बैठो से भी ਬੈਠੋ ਬੈਠੋ ਬੈਠੋ ਬੈਠੋ ਹੁਣ ਰੱਸੀ ਫੜਾ ਦੇਣੀ ਲੈ ਹੁਣ ਫੜਾਤੀ ਚਲੋ ਵੀ ਚਲੋ ਵੀ ਇਹ ਇਹ ਹਮ ਬਾਈ ਕਰ ਦਿਓ ਬਾਈ ਕਰ ਦਿਓ ਬਾਈ ਫੁੱਟਬਾਲ ਖੇਡੀ ਜਾਂਦੇ ਆ ਸਾਰੇ ਹਾ ਮੇਰੇ ਚ ਦਸਦਾ ਪਿਆ ਵਾ ਹੈ ਸਾਪ ਚਲਣ ਤਾਂ ਬਾਹਰ ਨੂੰ ਵੇਖ ਕੇ ਭੱਜ ਲੈ ਹੈ ਵੇਖ ਕੇ ਭੱਜ ਲੈ ਘਰ ਵੇਖ ਮੈਂ ਹੈ ਮੇਰੇ ਚ ਦਸਦਾ ਪਿਆ ਓਏ ਓਕੇ ਬਾਏ